ਜੋ ਕੋ ਮਗੇ ਮੰਤਰੀ ਜੀ ਦੇਖੋ ਸਾਰੇ ਦੱਸਾਂਗੇ ਕਿੰਨੇ ਠੱਗੀ ਮਾਰੀ ਆ ਉਹਨਾਂ ਤੋਂ ਬੇਨਤੀ ਆ ਕਿ ਵੋਟਰਾਂ ਦਾ ਜਾਗਰੂਕ ਪ੍ਰਚਾਰ ਬੰਦ ਹੋਣਾ ਸਤਾਨਤ ਜੀ ਨੂੰ ਜਾਂ ਸੋਣ ਨੂੰ ਜਾਗੋ ਉੱਠਦੇ ਹੋ ਨਾਲੇ ਲਾਂਦੇ ਆ ਗਏ ਭਈ ਆ ਗਏ ਆ ਗਏ ਭਈ ਆ ਗਏ ਬਾਰ ਮਕਾਨਾਂੋਂ ਸੇ ਸੇ ਨਿਕਲੋ ਬਾਰ ਮਕਾਨਾਂੋਂ ਸੇ ਜੰਗ ਪਹਿਲੇ ਬਗਾਇਆ ਗੋਰੋਂ ਕੋ ਹੁ ਬਗਾਏਂਗੇ ਚੋਰੋਂ ਕੋ ਪਹਿਲੇ ਬਗਾਇਆ ਗੋਰੋਂ ਕੋ ਹੁ ਬਗਾਏਂਗੇ ਚੋਰੋਂ ਕੋ ਬਸ ਨਾਲੇ ਹੋ ਜਾਏਗੀ ਅਸੀਂ 17 ਦਿਨ ਪ੍ਰਸ਼ ਕਰ ਲੋ ਸਾਰੀ ਕੋਸ਼ਿਸ਼ ਸਾਰੇ ਪਿੰਡਾਂ ਜਾਗੋ ਨਿਕਲੇ ਜੀ ਠੀਕ ਆ 12 ਨੂੰ 5 ਵਜੇ ਬੰਦ ਹੋ ਜਾਣਾ ਪ੍ਰਚਾਰ ਸੋ 17 ਨੂੰ ਰਾਤ ਨੂੰ ਸਾਰੇ ਨੇ ਜਾਗੋ ਕੱਢਣੀ ਆ ਇਹ ਹਰ ਮੱਲੇ ਦੇ ਰਿਸ਼ਤੇ ਆ ਪਜਾ ਠੀਕ ਆ ਬੀਟਰ ਜੀ ਤਿਆਰੀ ਕਰ ਲੋ ਸਾਰੇ 17 7000 7000 7000 ਕਿਟਲ ਦਾ ਹੈ ਭਾਈ ਕਿਟਲ ਦਾ ਦੂਆ ਦਾਲੀ ਜਿੰਦਾਬਾਦ ਮੈਨੂੰ ਤਾਂ ਨਹੀਂ ਕਹਿਣਾ ਚਾਹੀਦਾ ਸਾਡੇ ਨਾ ਬਿਹਾਰ ਤੋਂ ਬੰਦੇ ਆਏ ਅਮਰਸਰ ਅਸੀਂ ਮੀਟਿੰਗ ਰੱਖੀ ਉਹ ਬਿਹਾਰ ਵਾਲੇ ਵਿਚਾਰੇ ਕੇਰਲਾ ਵਾਲੇ ਨਿੱਕੇ ਵਿੱਚ ਤੇ ਸਾਡੇ ਸਰਦਾਰ ਭਾਦਰ ਲੰਬੇ ਲੰਬੇ ਉਹ ਸਾਰੇ ਉਹਨਾਂ ਆਏ ਦੇਖੋ ਮੈਨੂੰ ਮੇਰੇ ਕੋਲ ਆਇਆ ਕਰਦਾ ਜੋਗ ਸਾਹਿਬ ਆਪ ਮੈਂ ਹਾਂ ने ਆਪਣਾ ਸ੍ਰਿੰਦਰ ਸਿੰਘ ਜੇਕਰ ਗੱਲ ਕਰ ਲਈ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਦਿਨ हैं ਦਿਨ ਆਮ ਆਦਮੀ ਪਾਰਟੀ ਦੇ ਨਾਲ ਜੁੜ ਰਹੇ ਨੇ ਸੋ ਸਾਡੇ ਨਾਲ ਅਜਗਰ ਮੇਲ ਸਿੰਘ ਜੀ ਕਿਰਪਾ ਨਾਲ ਜੀ ਸਾਹਿਬ ਜੇ ਕਿਸੇ ਦਾ ਮਕਾਨ ਬਣਦਾ ਹੈ ਪੈਸੇ ਲੈਂਦੇ ਨੇ ਠੀਕ ਹੈ ਕੋਈ ਗਲੀਆਂ ਦੀ ਨਹੀਂ ਕੋਈ ਬਣਾਈ ਕੋਈ ਕੁਝ ਨਹੀਂ ਕੀਤਾ ਸਾਡੇ ਘਰ ਦੇ ਕਿ ਮੇਨ ਗਲੀ ਹੈ ਤੇ ਐਮਸੀ ਸਾਹਿਬ ਨਾਲ ਮੈਂ ਕਾਂਗਰਸ ਵਾਲਾ ਚੰਗਾ ਰਿਹਾ ਉਹਨਾਂ ਨਾਲ ਉਹਨਾਂ ਨੇ ਵੀ ਨਹੀਂ ਬਣਾਈ ਸਾਨੂੰ ਇਹ ਕਿ ਜੇ ਅਸੀਂ ਨਾਲ ਹੁੰਦੇ ਹੋਏ ਸਾਡੇ ਕੰਮ ਨਹੀਂ ਹੋਏ ਤੇ ਫਿਰ ਆਮ ਪਬਲਿਕ ਦਾ ਕੀ ਕੰਮ ਹੋਏਗਾ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਆਮ ਪਾਰਟੀ ਇਮਾਨਦਾਰ ਹੈ ਤੇ ਸਭ ਤੋਂ ਵਧੀਆ ਡਾਕਟਰ ਸਾਹਿਬ ਵਧੀਆ ਬੰਦੇ ਨੇ ਇਸ ਕਰਕੇ ਅਸੀਂ ਕਹਿੰਦੇ ਆ ਵੀ ਇਸ ਪਾਰਟੀ ਨਾਲ ਅਸੀਂ ਮਿਲੀਏ ਧੰਨਵਾਦ ਜੀ ਕੀ ਕਹੋਗੇ ਆਮ ਆਦਮੀ ਆ ਤੇ ਡਾਕਟਰ ਆ ਸਾਡਾ ਸਾਰਾ ਕਲੋਨੀ ਵੱਲੋਂ ਵੀ ਆਪਣੇ ਵੱਲੋਂ ਵੀ ਕੀ ਕਹੋਗੇ ਡਾਕਟਰ ਸਾਹਿਬ ਜੋ ਤੁਸੀਂ ਤੁਹਾਨੂੰ ਸਮਰਥਨ ਦੇ ਰਹੇ ਆ ਤੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਜੋ ਮਤਲਬ ਇਹਨਾਂ ਸਾਰਿਆਂ ਦੇ ਕੋਈ ਐਦਾਂ ਕੋਈ ਜਿਹੜਾ ਹੈ ਨਾ ਤਾਂ ਇਹ ਚਾਹੁੰਦੇ ਆ ਨਾ ਅਸੀਂ ਕਰਾਂਗੇ ਕਿਸੇ ਨਾਲ ਕੋਈ ਪੱਖਪਾਤ ਨਹੀਂ ਹੋਊਗਾ ਸਾਰਿਆਂ ਦੇ ਕੰਮ ਹੋਣਗੇ ਮਨੂੰ ਜਿਹੜਾ ਮਰਜ਼ੀ ਜਦੋਂ ਮਰਜ਼ੀ ਆ ਕੇ ਮਿਲ ਲੈ ਕੋਈ ਇਦਾਂ ਦਾ ਸਿਸਟਮ ਨਹੀਂ ਹੋਏਗਾ ਕਿ ਕੋਈ ਵਿਚਾਲੇ ਆ ਕੇ ਕੋਈ ਉਹਦਾ ਕੋਈ ਮੀਡੀਏਟਰ ਹੋਣਗੇ ਜਦੋਂ ਇਹਨਾਂ ਨੇ ਸਿਸਟਮ ਬਣਾਇਆ ਹੋਗਾ ਓਪਨ ਹਾਊਸ ਹੋਏਗਾ ਇਨਫੈਕਟ ਇਹ ਲੋਕ ਨਹੀਂ ਆਇਆ ਕਰਨੇ ਮੈਂ ਆਇਆ ਕਰੂੰਗਾ ਨਾਲ ਦੇ ਕੋਲ ਅਸੀਂ ਅਸੀਂ ਰਾਜਨੀਤੀ ਕਰਨ ਆਏ ਬਦਲਣ ਆਏ ਆ ਔਰ ਉਹਨੂੰ ਬਦਲਾਂਗੇ ਅਸੀਂ ਮਦੋਂ ਆਮ ਲੋਕਾਂ ਦੇ ਕੰਮ ਹੋਣਗੇ ਜੇਡੀ ਕੋਈ ਕੋਈ ਵਿਧਵਾ ਔਰਤ ਵੀ ਆ ਮੇਰੇ ਕੋਲ ਚੱਲ ਕੇ ਆਏਗੀ ਉਹਦਾ ਕੰਮ ਪਹਿਲਾਂ ਕਰੂੰਗਾ ਜੀ ਉਹਦਾ ਕੰਮ ਪਹਿਲਾਂ ਕਰਾਂਗਾ ਜੀ ਸੋ ਤੇ ਸਨ ਪਟਿਆਲਾ ਵਿਧਾਇਤੀ ਤੋਂ ਡਾਕਟਰ ਬਲਬੀਰ ਸਿੰਘ ਸੋ ਜੋ ਇਹਨਾਂ दिन ਨਾਲ ਦਿਨ ਬਿ ਦਿਨ ভোটার ਤੇ سپورਟਰ ਜੁੜ ਰਹੇ ਨੇ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਤੇ ਮੈਂ ਤੁਹਾਡਾ ਆਪਣਾ ਸਿੰਦਰ